वाई जी का खालसा वाई जी की फतेह जो कल नतीजे पंजाब पे आए हैं श्रमनी खालि दल दे प्रधान ते सूचे वर्कणा तरफां असि एक्सेप्ट करते हैं जो आया है सी जनता दी आवाज रब दी आवाज मांगू है ते असी सिर चुका के आज जे नतीजों करते हैं असि पार्टी दी मीटिंग भी सदी है ਜਿੱਥੇ ਅਸੀਂ ਪੂਰੇ सारे विचार भी ਕਰਾਂਗੇ एक बहुत ਵੱਡੀ ਜੁੰਮਵਾਰੀ आम आदमी पार्टी ਨੂੰ ਦਿੱਤੀ ਗਈ ਹੈ ਮੈਂ ਭਗਵੰਤ ਮਾਨ ਜੀ ਜੋ ਆਮ ਆਦਮੀ ਪਾਰਟੀ ਦੇ ਸੀਐਮ ਚਿਹਰੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਉਹਨਾਂ ਨੂੰ ਪਾਰਟੀ ਨੂੰ ਦਿੰਦਾ ਕਿਉਂਕਿ ਜੰਗ ਵਿੱਚ ਹਰ ਪਾਰਟੀ ਨੇ ਆਪਣਾ ਪੂਰਾ ਜੋਰ ਲਾਇਆ ਤੇ ਮੈਂ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਇਸ कि ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਦਿਨ ਰਾਤ ਮਿਹਨਤ ਕੀਤੀ ਐਨੀ ਮਿਹਨਤ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਜਿੰਨੀ ਐਕਤੀ ਕੀਤੀ ਹੈ ਤੇ ਆਪਣੇ ਜਿੰਨੀ ਲੀਡਰਸ਼ਿਪ ਨੇ ਕੀਤੀ ਹੈ ਸਾਡੇ ਸਾਰੇ ਕੈਂਡੀਡੇਟ ਨੇ ਕੀਤੀ ਹੈ ਬਾਕੀ ਰਿਜ਼ਲਟ ਤਾਂ ਪਰਮਾਤਮਾ ਦੇ ਹੱਥਾਂ 'ਚ ਆਣੇ ਦੀ ਲੱਗ ਰਹੀ ਹੈ ਨਹੀਂ ਕਾਰਨ ਹਲੇ ਵਿਚਾਰਾਂ ਲੋਕਾਂ ਨਾਲ ਵਿਚਾਰਾਂ ਕਰਕੇ ਆਪਣੇ ਆ ਜਿਹੜੀਆਂ देख ਦੇਖ सके या समझ ਸਮਝ सके, ਸਕੇ कोशिश ਕੋਸ਼ਿਸ਼ कि ਕਿ ਉਹ ਕਮੀਆਂ ਨੂੰ ਦੂਰ ਕਰੀਏ ਅੱਗੇ ਤੋਂ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਤੇ ਪੰਜਾਬੀਆਂ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਆ ਹੁਣ ਵੀ ਆ ਆਮ ਆਦਮੀ ਪਾਰਟੀ ਸਰਕਾਰ ਬੰਦੀ ਹੈ ਐਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਮੈਂ ਉਹ ਸ਼ੋਰ ਕਰਨਾ ਚਾਹਣਾ ਕੋਈ ਪੰਜਾਬ ਦਾ ਮਸਲਾ ਹੈ ਜਿੱਥੇ ਸਾਡੀ ਜੋ ਜਿੱਤੇ ਸਾਨੂੰ ਲੋੜ ਪਏ ਜਾਂਦੀ ਅਸੀਂ ਆਪਣੇ ਆਪ ਉੱਤੇ ਜਾਵਾਂਗੇ ਸਾਡੀ ਇੱਕੋ ਹੀ ਸੋਚ ਹੈ ਕਿ ਪੰਜਾਬ ਬਾਰਡਰ ਸਟੇਟ ਹੈ ਇਸ ਬਾਰਡਰ ਸਟੇਟ ਦੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਰੱਖਣੀ ਸਭ ਤੋਂ ਜ਼ਰੂਰੀ ਹੈ ਸੋ ਆਪਾਂ ਸਾਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਆ ਵਰਡਿਕਟ ਐਕਸੈਪਟ ਕਰਨਾ ਆਮ ਆਦਮੀ ਪਾਰਟੀ ਨੂੰ ਜੋ ਪੋਜ਼ਿਟਿਵ ਗੱਲ ਕਰਨਗੇ ਪ੍ਰੈਜ਼ ਔਰ ਆਪੋਜੀਸ਼ਨ ਜੇ ਜਿੱਥੇ ਵੀ ਕਮੀਆਂ ਹੋਣਗੀਆਂ ਅਸੀਂ ਉਹ ਕਮੀਆਂ ਵੀ ਠਾਵਾਂਗੇ ਪਰ ਅਖੀਰਸ ਮੈਂ ਵਧਾਈ ਜਰੂਰ ਦੇਣਾ ਚਾਹਣਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜੀ ਆਫਟਰ 57 ਸਰ ਬਾਦਲ ਫੈਮਿਲੀ ਦੇ ਵਿੱਚ ਪਹਿਲੀ ਵਾਰ ਆ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਨਹੀਂ ਫਿਰ ਕਿਸ ਤਰ੍ਹਾਂ ਦੇ ਨਾਲ ਗੋੜਾ ਦਾ ਕਰੋਗੇ ਦੇਖੋ ਵਿਧਾਨ ਸਭਾ ਚ ਅੰਦਰ ਜਾਣਾ ਜਾਂ ਬਾਹਰ ਜਾਣਾ ਉਹ ਮੈਂ ਨਹੀਂ ਰੱਖਦਾ ਸ਼੍ਰੋਮਣੀ ਅਕਾਲੀ ਦਲ ਜਿਵੇਂ ਮੈਂ ਕਿਹਾ ਪੰਜਾਬੀਆਂ ਦੀ ਆਵਾਜ਼ ਹੈ ਸਿੱਖ ਪੰਥ ਦੀ ਆਵਾਜ਼ ਹੈ ਖਾਲਸਾ ਪੰਥ ਦੀ ਆਵਾਜ਼ ਹੈ ਉਹ ਆਵਾਜ਼ ਸਦਾ ਰਹੂਗੀ ਜਿੱਥੇ ਵੀ ਆਪਣੇ ਪੰਜਾਬੀ ਨੂੰ ਖਾਲਸਾ ਪੰਥ ਨੂੰ ਦੁਨੀਆ ਵਿੱਚ ਕੋਈ ਸਮੱਸਿਆ ਆਏ ਦੇਸ਼ ਵਿੱਚ ਸਮੱਸਿਆ ਆਏ ਪੰਜਾਬ ਕਿਸਮੱਸਿਆ ਆਏ ਸ਼੍ਰੋਮਣੀ ਅਕਾਲੀ ਦਲ ਅੱਗੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਾਏਗੀ ਭਾਵੇਂ ਪਾਵਰ ਹੈ ਜਾਂ ਨਹੀਂ ਦੇਖੋ ਜੰਗਾਂ ਜਿੱਤੀਆਂ ਜਾਂਦੀਆਂ ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜਾਂ ਕਾਇਮ ਰਹਿੰਦੀਆਂ ਸ੍ਰੋਮਣੀ ਕਾਲੀ ਦਲ ਦਾ ਫੌਜ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਸਾਨੂੰ ਮਾਣ ਹੈ ਆਪਣੀਆਂ ਆ ਪਾਰਟੀ ਦੇ ਵਰਕਰਾਂ ਦੇ ਭਾਵੇਂ ਇੱਕੀ ਸਾਡੀ ਡਿਫੀਟ ਹੋਈ ਹੈ ਪਰ ਕੋਈ ਗੱਲ ਨਹੀਂ ਜਿੱਥਾਰ ਤਾਂ ਹੁੰਦੀਆਂ ਰਹਦੀਆਂ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਆਪਣੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਦੇਖੋ ਮੈਂ 6 ਪੰਜਾਬ ਦੇ कोने ਕੋਨੇ मैं ਮੈਨੂੰ ਲੱਗਦਾ ਕੱਲਾ ਮੈਂ ਹੋਣਾ ਜਿਹੜੇ ਪੰਜਾਬ ਦੇ ਹਰ ਅਸੈਂਬਲੀ ਹਲਕੇ 'ਚ ਆਪ ਗਿਆ ਆਪ ਉਹਨਾਂ ਨੂੰ ਵਰਕਰਾਂ ਨੂੰ ਮਿਲਿਆ ਤੇ गए ਵਰਕਰਾਂ ਨਾਲ ਪਿੰਡ-ਪਿੰਡ ਗਏ ਜਨਤਾ ਨੂੰ ਮਿਲਿਆ ਪਰ ਮੈਂ ਕਹਿ ਸਕਦਾ ਭਾਵੇਂ ਅਸੀਂ ਹਾਰ ਗਏ ਪਰ ਜਿਹੜੀ ਸਾਡੇ ਪਾਰਟੀ ਦੇ ਵਰਕਰਾਂ ਦਾ ਹੌਸਲਾ ਬਲੰਦ ਸੀ ਬਲੰਦ ਹੈ ਹਲੇ ਵੀ ਹੈ ਤੇ ਸਾਨੂੰ ਮਾਂ ਕਸਾ ਜਗਰਿਕੀ ਪ੍ਰਧਾਨ ਸੁਧਾਰ ਕੇ ਦੀ ਲਕਸ਼ਣ ਹੋ ਚੁੱਕੇ ਆ ਉਹਦੇ ਬਾਅਦ ਲੋਕ ਸਭਾ ਦੇ ਲਕਸ਼ਣ ਹੋਣ ਆ ਸੋਮਵਾਰੀ ਆ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ 'ਚ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਸੋਮਵਾਰ ਨੂੰ ਰੱਖ ਲਈ ਹੈ ਜਿੱਥੇ ਸਾਰੇ ਜਿਹੜੇ ਇਲੈਕਸ਼ਨ ਲੜੇ ਆ ਸਾਰੇ ਉਮੀਦਵਾਰਸ ਬੁਲਾਏ ਗਏ ਆ ਸਾਡੀ ਕੋਰ ਕਮੇਟੀ ਬੁਲਾਈ ਗਈ ਹੈ ਇਕੱਠੇ ਹੋ ਕੇ ਅਸੀਂ ਸਾਰੀਆਂ ਚੀਜ਼ਾਂ ਅਸੀਂ ਵਿਚਾਰ ਕਰਾਂਗੇ ਤੇ ਮੈਂ ਲੱਖਾਂ ਵੋਟਰ ਜਿਹੜੇ ਆ ਜਿਹੜੇ ਸਾਡੇ ਵੋਟਰ ਜਿਨ੍ਹਾਂ ਨੇ ਸਾਨੂੰ ਸਾਡੇ ਦੇ ਸਿਰ ਤੇ ਹੱਥ ਰੱਖਿਆ ਦਿਲ ਦੀ ਗ੍ਰਹਿਟੀ ਉਹਨਾਂ ਵੀ ਧੰਨਵਾਦ ਕਰਨਾ ਚਾਹਣਾ ਐ ਐਸ ਪਾਰਟੀ ਪ੍ਰੈਜ਼ੀਡੈਂਟ ਮੈਂ ਆਪਣੀ ਜਿੰਮਵਾਰੀ ਵੀ ਲੈਣਾ ਹੈ ਇਹ ਡਿਫੀਟ ਦੀ ਜਿੰਮਵਾਰੀ ਮੇਰੀ ਕਿਉਂਕਿ ਅਜਲ ਜਨਰਲ ਮੈਂ ਸੀ ਤੇ ਮੇਰੇ ਹੁੰਦੇ ਆ ਡਿਫੀਟ ਹੋਈ ਹੈ ਪਰਸੈਂਟੇਜ ਦਾ ਕਿੰਨਾ ਫਰਕ ਪਿਆ ਸੀ ਉਹ ਪਰਸੈਂਟੇਜ ਦਾ ਫਰਕ ਪਿਆ ਇੱਕ ਤੂਫਾਨ ਸੀ ਜਿਹਦਾ ਤੂਫਾਨ ਜਿਹਦਾ ਸਾਰਾ ਹੀ ਸਾਰੀਆਂ ਪਾਰਟੀਆਂ बड़े कैम है ते जड़ी पार्टी ਦੇ वर्कर ਕੈਮ ਹੋਏ ਜੇ ਤਾਰਾਂ ਦਾ ਹੁੰਦੀਆਂ ਰਹਦੀਆਂ ਆਈ ਵਰਕਰ ਤੁਸੀਂ ਦੇਖੋਗੇ ਅੱਗੇ ਫਤਿਹ ਵੀ ਕਰਨਗੇ ਸੁਮੇਤੀ ਵੱਡੇ ਬਾਦਲ ਸਾਹਿਬ ਕਦੇ ਕਦੇ ਨਹੀਂ ਹਾਰੇਗੇ 54 ਸਾਲਾਂ ਦੀ ਹਮਤ ਦੇ पहली बार 54 ਸਾਲਾਂ ਦੇ ਵਿੱਚ ਪਹਿਲੀ ਵਾਰ ਜਿੰਦਗੀ ਵਿੱਚ ਮੈਂ ਤੁਹਾਨੂੰ ਜੋ ਬਾਦਲ ਸਾਹਿਬ ਦੀ ਪੋਲਟਿਕਸ ਹੈ ਉਹ ਜਿਹੜਾ लीडर 16 साल जेल जा सकता है, जे ਚੌਂਦੇ बादल ਸਾਹਿਬ ਤੇ 16 साल जेल ਦੀ بجائے ਉਹ ਮੁੱਖ रह सकते ਸਕਦੇ ਸੀ ਐਜੀਓ ਆਪਸ਼ਨ 3 ਉਹ ਸੈਲਫलेस ਲੀਡਰ ਹੈ ਉਹਨਾਂ ਨੇ ਜੋ ਸੇਵਾ ਕੀਤੀ ਪੰਜਾਬ ਪ੍ਰਤੀ ਮੈਨੂੰ ਲੱਗਦਾ ਹੈ ਅੱਜ ਦੀ ਜਨਰੇਸ਼ਨ ਨਹੀਂ ਪਿਛਲੀਆਂ ਜਨਰੇਸ਼ਨਾਂ ਚੁੱਕ ਸਿਰਫ ਇਹ ਫੋਰ ਇਲੈਕਸ਼ਨਸ ਤੋਂ ਨੂੰ ਕੀ ਸਟ੍ਰੈਟਜੀ ਦੀਆਂ ਹੌਟ ਸੀਟਸ ਨੇ ਤੁਸੀਂ ਬੜੇ ਰਿਸਪੌਂਸੀਬਲ ਆ ਜਿਹੜਾ ਪਹਿਲਾਂ ਵੀ ਕੰਮ ਕੀਤਾ ਔਰ ਪਾਰਟੀ ਲੀਡ ਵੀ ਕੀਤਾ ਕੁਝ ਇਸ ਤਰ੍ਹਾਂ ਦੇ ਇਨਪੁਟ ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਅਸੀਂ ਆਪਣੇ ਵਰਕਰਾਂ ਦਾ ਹੌਸਲਾ ਦੇਖਦੇ ਸੀ ਆਪਣੇ ਵਰਕਰਾਂ ਦੀ ਮਿਹਨਤ ਦੇਖੀ ਹੈ ਕਿਸੇ ਚ ਕੋਈ ਕਮ ਨਹੀਂ ਸੀ ਤੁਹਾਨੂੰ ਉਦੋਂ ਸ਼ੱਕ ਹੁੰਦਾ ਜੇ ਮਿਹਨਤ ਆਪਣੇ ਵਰਕਰਾਂ ਨੂੰ ਪਤਾ ਲੱਗ ਜਾਵੇ ਮੈਨ ਨੇ ਥ੍ਰੀ ਕਰਦੇ ਪਜੇ ਜਾਨ ਮਾਰ ਕੇ ਮਿਹਨਤ ਕਰ ਰਿਹਾ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤੋ ਉਹ ਤਾਂ ਬੈਡ ਲੱਕ ਹੈ ਉਹ ਤਾਂ ਹੁੰਦਾ ਹੈ ਜ਼ਿੰਦਗੀ ਚ ਜਿਹੜੇ ਤੁਸੀਂ ਦੇਖੋ ਫੌਜ ਦਾ ਕੰਮ ਹੈ ਲੜਨਾ ਤੇ ਖਾਲਸਾ ਪੰਥ ਨੇ ਤਾਂ ਸਦਾ ਲੜਾਈਆਂ ਲੜੀਆਂ ਮੁਗਲਾਂ ਦੇ ਖਿਲਾਫ ਲੜਾਈ ਲੜਦੇ ਰਹੇ ਹਾਰਦੇ ਵੀ ਰਹੇ ਜਿੱਤਦੇ ਵੀ ਰਹੇ ਇਹਦਾ ਮਤਲਬ ਨਹੀਂ ਹੈ ਕਿ ਹਾਰ ਗਏ ਤੇ ਅਸੀਂ ਘਰੇ ਬਹਿ ਗਏ ਹਾਰਨ ਦਾ ਮਤਲਬ ਹੈ ਕਿ ਹੁਣ ਅਗਲੀ ਵਾਰ ਜਿੱਤਾਂਗੇ ਦੁਨਲਾ ਪਾਰਟੀ ਦੇ ਵਿੱਚ ਲੋਕਾਂ ਦਾ ਕੁਝ ਗੁੱਸਾ ਸੀ ਤੇ ਲੋਕਾਂ ਨੇ ਕੋਈ ਫੈਸਲਾ ਬਦਲਾ ਨਹੀਂ ਉਹ ਤਾਂ ਫੈਸਲਾ ਲਿਆ ਮੈਂ ਕਿਸੇ ਪਸਤਾਉਣ ਦੀ ਗੱਲ ਨਹੀਂ ਕਰਨਾ ਚਾਹੁੰਦਾ ਇਹ ਦੇਖੋ ਆ ਦਾ ਫੈਸਲਾ ਹੈ ਰੱਬ ਦਾ ਫੈਸਲਾ ਹੈ ਜੋ ਫੈਸਲਾ ਹੈ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਮੈਨੂੰ ਪੂਰੀ ਆਸ ਹੈ ਕਿ ਜਿਸ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਕੰਮ ਜ਼ਰੂਰ ਕਰੂਗੀ